ਅੱਜ ਜਨ ਅੱਜ ਦਾ ਦਿਨ ਬੜਾ ਮੈਂ ਕਰਮ ਵਾਲਾ ਦਿਨ ਤਾਂ ਬਾਬਾ ਰਾਜਾ ਰਾਜ ਸਿੰਘ ਜੀ ਤੇ ਬਾਬਾ ਚੜ੍ਹਤ ਸਿੰਘ ਜੀ ਸਾਰੀਆਂ ਪੌਜਾਂ ਅੱਜ ਸਾਡੇ ਨਾਲ ਗਰੀਬ ਘਰ ਦੇ ਘਰ ਦੇ ਵਿੱਚ ਪਹੁੰਚਨੇ ਧੰਨਵਾਦ ਕਰਦੇ ਆ ਬਾਬਾ ਜੀ ਦਾ ਕਿ ਅੱਜ ਪਹੁੰਚੇ ਨੇ ਤੁਹਾਨੂੰ ਪਤਾ ਹੀ ਇੱਕੇ ਬਾਬਾ ਜੀ ਦਾ ਸਾਰੇ ਜੱਗੇ ਦਾ ਜੇ ਅਸੀਂ ਗੱਲ ਕਰੀਏ ਕਿਸਾਨੀ ਅੰਦੋਲਨ ਦੀ ਪੈਸਾ ਤਾਂ ਪੰਜਾਬ ਨੂੰ ਬਹੁਤ ਵੱਡੀ ਦੇਣ ਹੈ ਪਰ ਜਦੋਂ ਸਾਝ ਪਈਆ ਬਾਬਾ ਜੀ ਨਾ ਬਾਬਾ ਜੀ ਨਾਲ ਸਾਝ ਉਦੋਂ ਪਈਆ ਜਦੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਿਨ ਅੱਜ ਦਾ ਦਿਨ ਬੜਾ ਮੈਂ ਕਰਮਾਂ ਵਾਲਾ ਜਾਂਦਾ ਬਾਬਾ ਰਾਜਾ ਰਾਜ ਸਿੰਘ ਜੀ ਤੇ ਬਾਬਾ ਚੜ੍ਹਤ ਸਿੰਘ ਜੀ ਸਾਰੀਆਂ ਫੌਜਾਂ ਅੱਜ ਸਾਡੇ ਇਸ ਗਰੀਬ ਘਰ ਦੇ ਘਰ ਦੇ ਵਿੱਚ ਪਹੁੰਚੇ ਨੇ ਧੰਨਵਾਦ ਕਰਦੇ ਆ ਬਾਬਾ ਜੀ ਦਾ ਕਿ ਅੱਜ ਪਹੁੰਚੇ ਨੇ ਸਾਨੂੰ ਪਤਾ ਏ ਕਿ ਬਾਬਾ ਜੀ ਦਾ ਸਾਰੇ ਜੱਥੇ ਦਾ ਜੀ ਅਸੀਂ ਗੱਲ ਕਰੀਏ ਕਿਸਾਨੀ ਅੰਦੋਲਨ ਦੀ ਪੈਸਾ ਤਾਂ ਪੰਜਾਬ ਨੂੰ ਬਹੁਤ ਵੱਡੀ ਦੇਣ ਹੈ ਪਰ ਜਦੋਂ ਸਾਝ ਪਈਆ ਬਾਬਾ ਜੀ ਨਾਲ ਬਾਬਾ ਜੀ ਨਾਲ ਸਾਝ ਉਦੋਂ ਪਈਆ ਜਦੋਂ ਕਿਸਾਨੀ ਅੰਦੋਲਨ ਚੱਲਦਾ ਸੀਗਾ ਬਹੁਤ ਵੱਡੀ ਬਾਬਾ ਜੀ ਦੀ ਦੇਣ ਰਹੀ ਹੈ ਬਾਬਾ ਜੀ ਨਾਲ ਉਦੋਂ ਇਹੋ ਜਿਹਾ ਪਿਆਰ ਬਣਿਆ ਕਿ ਬਾਬਾ ਜੀ ਨੂੰ ਮਨ ਕੇ ਚੱਲ ਫੋਨ ਤੇ ਗੱਲਾਂ ਕਿਤੇ ਵੀ ਮਿਲਦੇ ਆ ਬੜਾ ਚੰਗਾ ਲੱਗਦਾ ਬਾਬਾ ਜੀ ਨਾਲ ਇੰਨਾ ਪ੍ਰੇਮ ਪਿਆਰ ਬਣ ਗਿਆ ਪਰ ਬਾਬਾ ਜੀ ਕਹਿੰਦੇ ਵੀ ਕੱਲ੍ਹ ਜਨਮ ਦਿਨ ਤੇ ਨਹੀਂ ਆ ਗਿਆ ਤੇ ਅੱਜ ਬਾਬਾ ਜੀ ਪਹੁੰਚੇ ਨੇ ਬਾਬਾ ਜੀ ਦਾ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਕਰਦੇ ਆ दो ਤਨ ਬਾਰੀ ਪਹਿਲਾਂ ਕਿਹਾ ਵੀ ਜਿਹੜਾ ਡਾਕਟਰ ਵਾਲਾ काम कर ਰਿਹਾ ਪਾਨਾ ਸਾਹਿਬ ਬਹੁਤ ਚੰਗਾ कर रहे हैं। बाबा जी ਦੋ ਸ਼ਬਦ ਦੱਸੋ ਜੀ ਕੁਝ ਸਮਾਧ ਲਈ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਰੋਣੀ ਪੰਥ ਅਕਾਲੀ ਤਰਨਤਾਰਨ ਅਰਮਾ ਕਰਬਾ ਮਿਸਲ ਦੀਪ ਸਿੰਘ ਸਾਹਿਬ ਬਚਰਤ ਸਿੰਘ ਜੀ ਦਾਸ ਨਾਲੇ ਸਾਰੀਆਂ ਫੌਜਾਂ ਦੇ ਨਾਲ ਪਿੰਡ ਕੋਟ ਦੋਂਨੇ ਪਾਨੇ ਸਿੱਧੂ ਦੇ ਘਰ ਗ੍ਰਹਿ ਪਹੁੰਚੇ ਹੋਇਆ ਚੜ੍ਹਦੀ ਕਲਾ ਬਖਸ਼ ਕਰਨ ਹੌਨ ਰਹੀ ਸਮੇਂ ਦੇ ਵਿੱਚ ਇਹਨੂੰ ਤਰਕੀਆਂ ਬਖਸ਼ ਕਰਨ ਨਾਲ ਹੀ ਸਾਡਾ ਛੋਟਾ ਵੀਰ ਭਾਰਨਾ ਪਕੌੜਾ ਵੀ ਨਾਲ ਹੀ ਹੈ ਇਹਦਾ ਵੀ ਧੰਨਵਾਦ ਆ ਇਧਰ ਵੀਰ ਜੀ ਬੈਠੇ ਨੇ ਜਿਹੜੇ ਰੋਲ ਕਰਦੇ ਨੇ ਦੀਪੂ ਭੂਆ ਦਾ ਇਹਨਾਂ ਦਾ ਵੀ ਤੇ ਬਹੁਤ ਮਨ ਖੁਸ਼ ਹੋਇਆ ਤੇ ਜਿਹੜੀ ਇਹ ਗੱਲ ਕਰ ਰਹੇ ਨੇ ਮੈਸੇਜ ਜਦੋਂ ਕੋਈ ਇਹ ਫਿਲਮ ਬਣਾਉਂਦੇ ਨੇ ਛੋਟੀ ਕਮੇਡੀ ਜਾਂ ਹੋਰ ਉਹਦੇ ਵਿੱਚ ਮੈਸੇਜ ਛੱਡਦੇ ਨੇ ਵੀ ਕੋਈ ਸਵੇਧ ਮਿਲੇ ਉਹਦੇ ਜਿੱਥੇ ਹਾਸਾ ਵੀ ਇਹ ਮਨੁੱਖ ਖੋਸ਼ ਕਰਨੀਆਂ ਗੱਲਾਂ ਕਰਦੇ ਨੇ ਉੱਥੇ ਮੈਸੇਜ ਵੀ ਦਿੰਦੇ ਨੇ ਬਹੁਤ ਵਧੀਆ ਕਰਦੇ ਨੇ ਤੇ ਇੱਕ ਇਹਨਾਂ ਨੇ ਜਿਹੜਾ ਕੰਮ ਸ਼ੁਰੂ ਕੀਤਾ ਦਰਖਤ ਲਾਉਣ ਦਾ ਅੱਜ ਪੰਜਾਬ ਦੇ ਵਿੱਚ ਦਰਖਤਾਂ ਦੀ ਬਹੁਤ ਘਾਟ ਆ ਸਾਨੂੰ ਹਰੇਕ ਪਿੰਡ ਦੇ ਵਿੱਚ ਜਿਵੇਂ ਭਾਨੇ ਸਿੱਧੂ ਨੇ ਆਪਣੇ ਪਿੰਡ ਕੋੜਦਣਾ ਦੇ ਵਿੱਚ ਦੋ ਕਿਲੇ ਦਰਖਤ ਲਾਏ ਨੇ ਅਸੀਂ ਕਹਿੰਨਾ ਵੀ ਸਾਰੇ ਨਗਰਾਂ ਦੇ ਵਿੱਚ ਹਰੇਕ ਪੰਚਾਇਤੀ ਜ਼ਮੀਨ ਦੇ ਵਿੱਚ ਤਾਂ ਹੀ ਉਹ ਜਿੱਥੇ ਹਰਿਆਵਲ ਹੋਊਗੀ ਜਿੱਥੇ ਦਰਖਤ ਹੋਣਗੇ ਉਥੇ ਆਕਸੀਜਨ ਵੀ ਹੋਊਗੀ ਉਥੇ ਬਰਸਾਤ ਵੀ ਜਿਆਦਾ ਪਊਗੀ ਤੇ ਪਾਣੀ ਦੀ ਬਚਤ ਵੀ ਰਹਿੰਦੀ ਆ ਤੇ ਆਕਸੀਜਨ ਵੀ ਉਥੇ ਕੰਮ ਨਹੀਂ ਹੁੰਦੀ ਜਦੋਂ ਦਰਖਤ ਖਤਮ ਹੋ ਗਏ ਆਕਸੀਜਨ ਵੀ ਖਤਮ ਹੋ ਗਏ ਫਿਰ ਬਿਮਾਰੀਆਂ ਫੈਲਦੀਆਂ ਨੇ ਇਸ ਕਰਕੇ ਹਰੇਕ ਨਗਰ ਦੇ ਵਿੱਚ ਜਿਹੜਾ ਇਹ ਕੰਮ ਚਲਾਇਆ ਇਹਨਾਂ ਨੇ ਵੀ ਧਰੱਕ ਲਾਉਣ ਦਾ ਅਸੀਂ ਉਹਨਾਂ ਦਾ ਵੀ ਇਹਨਾਂ ਪਾਣੀ ਦੀ ਬਚਤ ਤੇ ਜਿਹੜਾ ਬਿਮਾਰੀਆਂ तो ਅਸੀਂ दूर रह सकी ਆਕਸੀਜਨ मिल ਸਕੇ ਤੇ ਸਾਡੇ ਪੰਜਾਬ ਦੇ ਵਿੱਚ بارش बद ਵੱਧ ਤੋਂ ਵੱਧ ਹੋਵੇ ਕਿਉਂਕਿ ਪਾਣੀ ਦਾ ਜਿਹੜਾ ਰਸਾਤਲਾ ਥੱਲੇ ਜਾਂ ਰਿਹਾ ਡੂੰਗਾ ਚਲਿਆ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਪਾਣੀ ਦਾ ਸੰਕਟ ਬਣ ਸਕਦਾ ਇਸ ਕਰਕੇ ਸਾਰਿਆਂ ਨੂੰ ਜਿਹੜੇ ਇਹ ਉਪਰਾਲੇ ਨੇ ਰੋਕਣ ਵਾਸਤੇ ਸਾਨੂੰ ਉਪਾਅ ਕਰਨੇ ਚਾਹੀਦੇ ਹੁਣ ਤੋਂ ਹੀ ਕੰਮਰ ਕਸ ਕੇ ਕਦ ਕੱਟ तो ਕੱਟ ਜਿਹੜਾ ਇੱਕ ਮਨੋਖਾ ਜਿਹਾ ਬੀਬੀ बीबी ਇਹ ਸਿੰਘਾ ਹਰੇਕ ਇੱਕ एक एक दो दो ਲਾਵੇ लावे ਨਾਲ ਉਹਦਾ ਪਾਲਣ ਪੋਸਣ ਵੀ ਕਰਿਓ ਨੂੰ ਪਾਣੀ ਵੀ ਦੇ ਫੇਰੀ ਗੱਲ ਬਣਦੀ ਆ ਇਕੱਲੇ ਲਾ ਕੇ ਨਾ ਉਹ ਸੁੱਕ ਜਾਣਾ ਇਸ ਕਰਕੇ ਧੰਨਵਾਦ ਸਾਰਿਆਂ ਦਾ ਇਹ ਵੀਡੀਓ ਆ ਤੇ ਆਪਣਾ ਬਾਬਾ ਜੀ ਬਾਬਾ ਜੀ ਦੇਖਦੇ ਉਹਨੇ ਸਾਰੇ ਠੀਕ ਹੈ ਜਦਾ ਸਾਰਾ ਦੇ ਵਿੱਚ ਅਸੀਂ ਕਹਿੰਦੇ ਹਾਂ ਜੀ ਉਸਤਾਦ ਜੀ ਤੁਸੀਂ ਕੁਝ ਬਿਲਕੁਲ ਮੈਂ ਤਾਂ ਮੈਂ ਮੈਂ ਇਹ ਗੱਲ ਕਹਿਣਾ ਅੱਜ ਦਰਸ਼ਨ ਹੋਏ ਤੇ ਸ਼ਾਬਦ ਨਹੀਂ ਕੋਈ ਬਹੁਤ ਮਾਨ ਖੁਸ਼ ਹੈ बहुत, जी। बहुत, दी जी। ते। ते। बहुत तमन्ना ਵੀ ਬਹੁਤ ਕਹਿੰਦੇ ਹੁੰਦੇ ਜੀ ਬਾਬਾ ਜੀ ਹਾਂ ਜੀ ਤੇ ਬਹੁਤ ਤਮੰਨਾ ਸੀਗੀ ਦਰਸ਼ਨ ਕਰਨ ਦੀ ਸੋ ਅੱਜ ਕਰਮਾ